हां भाई सास्से काल वीर सॉरी थोड़ा बिजी सी गए की हाल भाई? भाई नूं, नूं बन्दा बन्दा है भाई ठीक ठाक और ठीक ठाक हूं भाई ਵੀਰੇ ਬੰਦਾ ਕਿਸੇ ਦੇ ਘਰੋਂ ਗੁੰਮਿਆ ਲੱਗਦਾ ਨਾ ਕਿਸੇ ਨੇ ਕੁੱਟਿਆ ਘਟਿਆ ਲੱਜ ਮਤਲਬ ਕੰਮ-ਕੁੰਮ ਕਰਾ ਲੈਂਦੇ ਹਰਕਤਾਂ ਵਾਲੇ ਹੱਥ ਨਹੀਂ ਹੈਗੇ ਤੇ ਪੁੱਤ ਕਿਵੇਂ ਆ ਠੀਕ ਆ ਠੀਕ ਹੈ ਪੁੱਤ ਟੀ ਨਾ ਤਰਾ ਉੱਟ ਖੜਾ ਹੋ ਖੜਾ ਹੋ ਕੀ ਹੋਇਆ ਪੁੱਤ ਕੀ ਹੋਇਆ ਕੀ ਹੋਇਆ ਮਿੱਟੀ ਉਹ ਮਿੱਟੀ ਸੀਗੀ ਵੀਰੇ ਦੇ ਨਵਾ ਕੀ ਹੋਇਆ ਹੈ ਉਹ ਛੋਟੇ ਵੀਰੇ ਕੀ ਹੋਇਆ ਤੈਨੂੰ ਕੀ ਨਾਂ ਤਰਾ ਨਾਮ ਦੱਸਿਆ ਨਹੀਂ ਕੋਈ ਵੀਰੇ ਨਾਮ ਨਹੀਂ ਦੱਸ ਸਕਦੇ ਅਸੀਂ ਉਧਰ ਨਾਮ ਕੀ ਆ ਪੁੱਤਰਾ ਪੁੱਛਦੇ ਸੀ ਨਾਮ ਕੀ ਆ ਪੁੱਤਰਾ ਵਾਹਿਗੁਰੂ जी का ਖਾਲਸਾ ਵਾਹਿਗੁਰੂ जी की ਫਤਿਹ ਜੀ ਇਹ वीर ਵੀਰ तो ਤੋਂ ਆਏ ਨੇ ਸਮਰਾਲੇ तो ਤੋਂ कॉल आई ਆਈ ਸੀ ਕੁਝ ਘੰਟੇ ਪਹਿਲਾਂ ਵੀਰ ਉਹਨਾਂ ਦੇ ਇਹਨਾਂ ਨੇ ਸਾਨੂੰ ਵੀਡੀਓ ਭੇਜੀ ਇਹ ਬੱਚਾ ਇਹਨਾਂ ਨੂੰ ਮਿਲਿਆ ਬਹੁਤ ਮਾੜੀ ਹਾਲਤ ਦੇ ਵਿੱਚ ਇਹ ਬੱਚਾ ਖਾਲੀ ਇੱਕ ਪਲਾਟ ਦੇ ਵਿੱਚ ਪਿਆ ਸੀ ਇੱਟਾਂ ਜੀਆਂ ਦੇ ਉੱਪਰ ਬੈਠਾ ਸੀਗਾ ਤੇ ਇਹਨਾਂ ਨੇ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਵੀ ਵਰਗੀ ਜਗਾ ਦੇ ਵਿੱਚ ਇਹ ਵੀਰ ਪਿਆ ਸੀ ਇਹ ਅੱਜ ਦੁਪਹਿਰੇ 4:18 ਕਿ ਮਿੰਟ ਤੇ ਇਹ ਵੀਰ ਉਹਨਾਂ ਨੇ ਵੀਡੀਓ ਭੇਜੀ ਲੱਗ ਪਾਕਿਸਤਾਨ देखो ਆ ਦੇਖੋ ਜੰਗਲ ਜਿਆ ਉਹ ਦੇਖੋ ਤੁਸੀਂ ਕਿੱਥੇ ਇਹ ਬੱਚਾ ਪਿਆ ਸੀਗਾ ਇਨਕ ਇੱਥੇ ਇਹ ਵੀਰ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੇ ਫਿਰ ਉੱਥੋਂ ਇਹਨੂੰ ਬਾਹਰ ਕੱਢ ਕੇ ਲਿਆਂਦਾ ਜਿਹੜਾ ਇਹ ਪਿਲਾ ਪਿਲਾ ਨਹੀਂ ਨਹੀਂ ਨਹੀਂ ਕੁਝ ਨਹੀਂ ਆ ਇਹਨਾਂ ਨੇ ਮੁੰਡਿਆਂ ਨੇ ਬਹੁਤ ਮਾੜੇ ਹਾਲਾਤ ਸੀ ਗੰਦੇ ਕੱਪੜੇ ਪਾਏ ਹੋਏ ਸੀਗੇ ਮਿੱਟੀ-ਮੁੱਟੀ ਪੈਰਾਂ ਤੇ ਲੱਗੀ ਹੋਈ ਸੀ ਹੱਥਾਂ ਪੈਰਾਂ ਤੇ ਤੇ ਫਿਰ ਪ੍ਰਸ਼ਾਦਾ ਸ਼ਿਕਾਇਆ ने ਨੇ ने आप ਨੇ अपने ਹੀ ਆਪਣੇ ਹੱਥੀ ਲਿਆ ਕੇ ਹਨਾ ਘਰੋਂ ਜਿਵੇਂ ਆਪਣਾ ਪੰਡਤ ਆ ਬੱਚਾ ਜਿਵੇਂ ਹਨਾ ਉਦਾਂ ਹੀ ਐ ਕਰੀ बार-बार ਮੈਂਟਲੀ ਠੀਕ ਨਹੀਂ ਤੇ ਕਿਸੇ ਦੇ ਜਿਵੇਂ ਘਰੋਂ ਗੁੰਮਿਆ ਹੁੰਦਾ ਬੱਚਾ ਇਹ ਕਿਉਂਕਿ ਇਹ ਵੀ ਚੱਕਣੀ ਬੋਲਣੀ ਦੇਖਣੀ ਆਪਣੇ ਆਪ ਤੇ ਬਿਆਨ ਕਰਦੀ ਆ ਵੀ ਇਹ ਕਿਸੇ ਚੰਗੇ ਥਾਂ ਤੋਂ ਆਇਆ ਮੈਂ ਦੇਖੂ ਵੀ ਨਾਂ ਨਾਂ ਵਗੈਰਾ ਕੱਟੇ ਹਨਾ ਸਾਰਾ ਕੁਝ ਕੀਤਾ ਇਹਨਾਂ ਨੇ ਕੱਪੜੇ ਬਹੁਤ ਗੰਦੇ ਸੀਗੇ ਤੇ ਇਹ ਵੀਡੀਓ ਚੋਕਦੀ ਉਹ ਵੀਡੀਓ ਹਾਂਜੀ ਵੀਰੇ ਦਿਖਾਓ ਥੱਲੇ ਚੱਕੇ ਕੱਪੜੇ ਉਹ ਜਿਹੜੇ ਪਾਏ ਹੋਏ ਸੀ ਇਹਦੇ ਉਹ ਕਿੱਥੇ ਆ ਸਾਡੇ ਪੈਰ ਇਹਦਾ ਸਾਰਾ ਪਜਾਮਾ ਨਾਲ ਖੂਨ ਨਾਲ ਲਿਬੜਿਆ ਹੋਇਆ ਸੀ ਜਾ ਵੀਰ ਹੁਣੀ ਦੱਸਦੇ ਆ ਵੀ ਜੋਕ ਇਹਨੂੰ ਲੀਚ ਕਹਿੰਦੇ ਜਿਹਨੂੰ ਹਾਂਜੀ ਹਾਂਜੀ ਇਹਦੇ ਲੀਚ ਲੱਗੀ ਹੋਈ ਸੀਗੀ ਲੱਤ ਨੂੰ ਆ ਦੇਖੋ ਵੀਰੇ ਆ ਤੋ ਕਿ ਕਿਸੇ ਛੱਪੜ ਛੱਪੜ ਦੇ ਵਿੱਚ ਆ ਆ ਸੱਟਾਂ ਰੋਟੀ ਖਵਾਉਂਦੇ ਸੀ ਉਹ ਨਿਕਲ ਗਈ ਜੋਕ ਦੇਖੋ ਆ ਜੋਕ ਲੀਚ ਲੱਤ ਤੋਂ ਲੱਗੀ ਹੋਈ ਕਿਵੇਂ ਖੂਨ ਪੀ ਜਾਂਦੀ ਸੀ ਇਹਦਾ ਨੀ ਮੋਟੀ ਹੋਈ ਪਈ ਸੀ खून ही ਖੂਨ ਹੈ ਜਿਹੜਾ ਜੋਕ ਦਾ ਨਾ ਲੀਚ ਦਾ ਜਿਹੜਾ ਨਚੜ ਨਚੜ ਕੇ ਕਿਉਂਕਿ ਜੋਕ ਬਾਹਰ ਪਿੱਛੇ ਦੀ ਫੇ ਖੂਨ ਕੱਢੀ ਜਾਂਦੀ ਹੈ ਮੂਹਰ ਦੀ ਪੀ ਜਾਂਦੀ ਹੁੰਦੀ ਆ ਉਹ ਤੇ ਉਹਨੇ ਜੋਕ ਨੇ ਇਹਦਾ ਖੂਨ ਹੈ ਜਿਹੜਾ ਉਹ ਕਿੰਨਾ ਪੀ ਲਿਆ ਸੀਗਾ ਦੇਖੋ ਇੱਕ ਅੱਜ ਕੱਲ ਲੋਕ ਅਮੀਰ ਲੋਕ ਹੈ ਜਿਹੜੇ ਥੈਰੇਪੀ ਕਰਾਉਂਦੇ ਆ ਲੀਚ ਥੈਰੇਪੀ ਪਰ ਗਰੀਬ ਦੀ ਤਾਂ ਵਿਚਾਰੇ ਦੀ ਜੋਕ ਨੇ ਜਾਨ ਹੀ ਲੈ ਲੈਣੀ ਸੀ ਜੇ ਕਿਤੇ उन्हें सारा खून ਇਹਦਾ ਨਿਚੋੜ देना ਸੀ ਆ ਦੇਖੋ ਖੂਨ ਹੁਣ ਤਾਂ ਸੀ ਦਿਖਾ ਨਹੀਂ ਸਕਦੇ ਕਿ ਲਾਈਵ ਇਹਦੇ ਵਿੱਚ ਇਹਨਾਂ ਨੇ ਸਾਡਾ YouTube ਵਾਲਿਆਂ ਨੇ ਵੀ ਜਾਂ Facebook ਵਾਲਿਆਂ ਨੇ ਵੀ ਸਾਡਾ ਉਹ ਕਰ ਦੇਣਾ ਦੂਰ ਰੱਖੀ ਤੁਹਾਡਾ ਕਾਕਾ ਆ ਦੇਖੋ ਆ ਕਬੋਈ ਹੋਈ ਸੀ ਇਹਦੇ ਆ ਦੇਖੋ ਸਾਰੀਆਂ ਰਗਣਾ ਬੱਝੀਆਂ ਆ ਰਗਣਾ ਜੇ ਖੇਤਾਂ ਵਿੱਚ ਦੀ ਭੱਜਾ ਹੁੰਦਾ ਜਿਵੇਂ ਹੈਨਾ ਕਿਤੇ ਬੂਝੀਆਂ ਵਾਧੀਆਂ ਵਿੱਚ ਦੀ ਆ ਪੈਰ ਤੇ ਵੀ ਆ ਮੇਰੇ ਜਮੀ ਟੁੱਟਿਆ ਹੋਇਆ ਪਾਣੀ ਸਾਰੇ ਫਿਰ ਏਡੇ ਏਡੇ ਨਾ ਹੋਏ ਸੀ ਵੀਰੇ ਓਏ ਉੱਠ ਆ ਦੇਖਾਉਣਾ ਨਹੀਂ ਦਗਾ ਇਧਰ ਦੇਖ ਪੁੱਤ ਇਧਰ ਦੇ ਕੋਈ ਸਰੀਰ ਦੇ ਉੱਤੇ ਕੋਈ ਨਿਸ਼ਾਨ ਕੋਈ ਨੇ ਨਿਸ਼ਾਨ ਕੁੱਟ ਮਾਰਦੇ ਨਿਸ਼ਾਨ ਹੈਗੇ ਤਾਂ ਹੀ ਕਹਿੰਦੀ ਸੀ ਉਹ ਦੇ ਨਿਸ਼ਾਨ ਹਮ ਉਸ ਲੋਟਰ ਵੀ ਪਤਾ ਨਹੀਂ ਵਿਚਾਰਾ ਕਿੱਥੋਂ ਕਿੱਥੋਂ ਕੁੱਟ ਖਾਂਦਾ ਫਿਰ ਜਦੋਂ ਇਹ ਮਤਲਬ ਡਿਪਰੈਸ਼ਨ ਸਾਰੀ ਮੁਠੀਆਂ ਜੋਰ ਨਾਲ ਮੀਚ ਲੰਦਾ ਆਹ ਸੰਡੇ ਕੋਲ ਦੇ ਬੰਦੇ ਹੈਗੇ ਉਹ ਵੀ ਐਂ ਕਰਦੇ ਆ ਮੈਂ ਨਹੀਂ ਜਮੇ ਵੀਰੇ ਐਂ ਕਰ ਲੈਣੀ ਤੇ ਦੰਦ ਗੰਦਾ ਦੀ ਬਾਜ ਬੰਦੇ ਨੂੰ ਮੈਂ ਦੂਜੇ ਬੰਦੇ ਦੂਰ ਖੜੇ ਨੂੰ ਆਉਂਦੀ ਹੈ ਨਹੀਂ ਓਏ ਕੁਛ ਨਹੀਂ ਹੁੰਦਾ ਕੁਛ ਨਹੀਂ ਕੋਈ ਨਹੀਂ ਕੁਛ ਨਹੀਂ ਹਾਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਇਹ ਬੱਤ ਕੋਰ ਕੋ ਨਿਸ਼ਾਨ ਕੋ ਸਰੀਰ ਦੇ ਉੱਤੇ ਕੋਈ ਵੱਡੀ ਕੋ ਜਾਂ ਆਪਰੇਸ਼ਨ ਹੋਇਆ ਹੋਵੇ ਕੋਈ ਨਮਾਇਆ ਕੋਈ ਕਿਡਨੀ ਦਾ ਖੜਾ ਹੋ ਖੜਾ ਹੋ ਖੜਾ ਹੋ ਖੜਾ ਹੋ ਖੜਾ ਕਰੋ ਇਹਨੂੰ ਗੁਰਦਾ ਕੱਢਿਆ ਹੁੰਦਾ ਨਾ ਬੱਸ ਆ ਗਏ ਸੱਤਾਂ ਬੈਠੇ ਬੱਜੀਆਂ ਨੇ ਹੂੰ ਹੂੰ ਤੁਸ ਮੇਂ ਕੁਛ ਨਹੀਂ ਕੁਛ ਨੀ ਆ ਕੋਛ ਨਹੀਂ ਕੁਛ ਨਹੀਂ ਆ ਕੋਛ ਨਹੀਂ ਕੁਛ ਨਹੀਂ ਕੁਛ ਨਹੀਂ ਆ ਆ ਦੇਖਵਾ ਜਮੇ ਕੁਛ ਨਹੀਂ ਤੇ ਇਹ ਬੱਚਾ ਜੇ ਕੋਈ ਪਹਿਚਾਨਦਾ ਜਾਂ ਕੋਈ ਜਾਣਦਾ ਹਨਾ ਤਾਂ ਪਲੀਜ਼ ਸਾਡੇ ਨਾਲ ਓਏ ਰਾਜ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਹੈਲੋ ਹੈਲੋ ਤਾਂ ਕਰ ਲਾ ਕੀ ਕਹਿ ਰਿਹਾ ਜੀ ਵਾਲਾ ਹੱਥ ਹੈ ਠੀਕ ਹੈ ਠੀਕੇ ਕਹਿੰਦਾ ਵੀਰੇ ਛੋੜ ਦਿਓ ਛੋੜ ਦਿਓ ਮੇਰੇ ਭਗਵਾਨ ਮੈਂ ਲਗਾ ਦੂੰਗਾ ਮੇਰੇ ਕੋਲ ਲਗਾ ਦੂੰਗਾ ਉੱਥੇ ਤੁਸੀਂ ਆਸ-ਪਾਸ ਪੁੱਛਿਆ ਇਹ ਕਿੰਨੇ ਕ ਦਿਨਾਂ ਤੋਂ ਉੱਥੇ ਲੋਕ ਦੇਖ ਰਹੇ ਸੀ ਇਹਨੂੰ ਅਸੀਂ ਉੱਥੋਂ ਜਾਨਕੀ ਜਦੋਂ ਅਸੀਂ ਆ ਡੀਡੀਆਰ ਕਟਾਉਣ ਗਏ ਸੀ ਸਾਨੂੰ ਕਿਸੇ ਬੰਦੇ ਨੇ ਦੱਸਿਆ ਉਹ ਕਹਿੰਦੇ ਵੀ ਇਹ ਮਤਲਬ ਕਿ 2-3 ਦਿਨ ਪਹਿਲਾਂ ਐਸਡੀਐਮ ਆਫਿਸ ਦੇ ਸਾਹਮਣੇ ਬੈਠਾ ਸੀ ਕਿਉਂਕਿ ਮੈਂ ਵੀ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਇਹ ਦੇਖਿਆ ਲੱਗਦਾ ਕਿਉਂਕਿ ਮੈਂ ਉੱਥੇ ਕਲਾਸ ਲਾਉਣ ਜਾਣਾ ਤਾਂ ਕਰਕੇ ਮੈਂ ਉੱਥੇ ਦੇਖਿਆ ਹੋ ਸਕਦਾ ਅੱਜ ਤੁਸੀਂ ਉੱਥੇ ਕੀ ਕਰਦੇ ਜਿੱਥੇ ਮਿਲਿਆ ਤੁਹਾਨੂੰ ਮੈਂ ਤਾਂ ਘਰੇ ਬੈਠਾ ਸੀਗੇ ਸਾਡੇ ਘਰ ਦੇ ਨਾਲ ਪਲਾਟ ਆ ਪਲਾਟ ਦੇ ਨਾਲ ਸਰਵਿਸ ਸਟੇਸ਼ਨ ਵੀਰ ਆਇਆ ਕਰੇ ਵੀ ਜਾ ਕੇ ਤਾਂ ਹੈ ਕੌਣ ਆ ਖਬੜਾ ਚਲੋ ਅਸੀਂ ਜਾ ਕੇ ਜਦੋਂ ਦੇਖਿਆ ਜੀ ਮੈਂ ਨਾਲ ਦੀ ਨਾਲੇ ਜਾਂਦੇ ਜਾਂਦੇ ਨਹੀਂ ਵੀਡੀਓ ਬਣਾ ਲਈ ਹੈ ਨਾ ਤੇ ਜਦੋਂ ਇਹਨੂੰ ਜਾ ਕੇ ਦੇਖਿਆ ਇਹ ਮਤਲਬ ਕਿ ਹਾਲਤ ਇੰਨੀ ਕਿ ਜ਼ਿਆਦਾ ਸੀ ਯਾ ਸਾਰੇ ਆ ਉਰੇ ਇਹਦੇ ਮੱਛਰੇ ਮੱਛਰ ਸੀ ਮੱਛਰਾਂ ਨਾਲ ਵੀ ਉਹ ਮੈਂ ਦੇਖਿਆ ਪਲਾਟ ਦੇ ਭਰਿਆ ਪਿਆ ਮੱਛਰ ਨਾਲ ਵੀਡੀਓ ਚ ਵੀ ਦਿਖਦਾ ਹੈ ਤੁਹਾਨੂੰ ਵੀ 7 ਫੁੱਟ ਦਾ ਤੇ ਖੋਮ ਉੱਥੇ ਹੀ ਪਿਆ ਰਿਆ ਮੀਂਹ ਤੇ ਤੇ ਕੱਪੜੇ ਗਿੱਲੇ ਕਹਿੰਦੇ ਪਹਿਲਾਂ ਜਣ ਜਿਵੇਂ ਬੈਠਾ ਜੇ ਤੱਕ ਲੈ ਜਿਹੜਾ ਏਰੀਆ ਮਾਛੀਵਾੜਾ ਰੋਡ ਤੇ ਨਨਕਾਣਾ ਸਾਹਿਬ ਸਕੂਲ ਹੈ ਕਿਉਂਕਿ ਐਨ ननकाना ਕਾਰਣਾ ਸਾਹਿਬ ਸਕੂਲ ਦੇ ਆਪੋਜੀਟ ਸਾਈਡ ਮਹੱਲਾ ਜਾਂ ਕੀ ਵੱਜਦਾ ਗੁਰੂ ਗੋਬਿੰਦ ਸਿੰਘ ਨਗਰ ਗੁਰਗੋਵਿੰਦ ਸਿੰਘ ਨਗਰ ਦੇ ਵਿੱਚੋਂ ਇਸ ਬੱਚੇ ਨੂੰ ਲੈ ਕੇ ਆਏ ਨੇ ਇਹਦੀ ਬੱਚੇ ਦੀ ਉਮਰ 17-18 ਸਾਲ ਵੀ ਤੋਂ ਥੱਲੇ ਲੱਗਦਾ ਹੈ ਕਿਉਂਕਿ ਹਜੇ ਦਾੜੀ ਮੁੱਛਾਂ ਮੜੀਆਂ ਮੜੀਆਂ ਆਉਣ ਹੀ ਲੱਗੀਆਂ ਹਜੇ ਬੋਡੀ ਦੇ ਉੱਪਰ ਸਰੀਰ ਦੇ ਉੱਤੇ ਵਾਲ ਆ ਜਿਹੜੇ ਉਹ ਪ੍ਰੋਪਰਲੀ ਆਏ ਕੀਦਾ ਪੋਤਾ ਕੀਦਾ ਇਹ ਦੋਤਾ ਇਹ ਆਪਾਂ ਸਾਰਿਆਂ ਨੇ ਲੜ ਕੇ ਪਤਾ ਕਰਨਾ ਹੋ ਸਕਦਾ ਇਹਦੀ ਮਾਂ ਤੜਫਦੀ ਫਿਰਦੀ ਹੋਵੇ ਇਹਨੂੰ ਲੱਭਦੀ ਹੋ ਸਕਦਾ ਇਹਦਾ ਬਾਪ ਇਹਨੂੰ ਲੱਭਦਾ ਫਿਰਦਾ ਹੋਵੇ ਹੋ ਸਕਦਾ ਇਹਦੀ ਦਾਦੀ ਆਪਣੇ ਪੋਤੇ ਨੂੰ ਤੜਫਦੀ ਹੋਵੇ ਹੋ ਸਕਦਾ ਦਾਦਾ ਜਾਂ ਨਾਨਾ ਜਾਂ ਨਾਨੀ ਜਾਂ ਕੋਈ ਭੂਆ ਜਾਂ ਕੋਈ ਚਾਚਾ ਕੋਈ ਤਾਇਆ ਕਿਉਂਕਿ ਹਰ ਇੱਕ ਰਿਸ਼ਤੇ 'ਚ ਅਸੀਂ ਬੱਜੇ ਹੋਏ ਆਂ ਇਹ ਹਾਲਾਤ ਆ ਜਿਹੜੇ ਉਹ ਵੀਰ ਦੱਸਦੇ ਆ ਜਰੂਰ ਵੀ ਇਹਨੂੰ ਕਿਸੇ ਨੇ ਕੁੱਟਿਆ ਹੋਇਆ ਕਾਫੀ ਨਿਸ਼ਾਨ ਨੇ ਸਰੀਰ ਤੇ ਇਹ ਕਿਸੇ ਖੇਤਾਂ ਦੇ ਵਿੱਚ ਦੀ ਜਿਵੇਂ ਭੱਜਿਆ ਹੁੰਦਾ ਜੰਗਲ ਦੇ ਵਿੱਚ ਦੀ ਇਹਦੇ ਚੀਰੇ ਆਏ ਹੋਏ ਆ ਬਹੁਤ ਛੋਟੇ ਛੋਟੇ ਬਰੀਕ ਬਰੀਕ ਹੱਥਾਂ ਤੇ ਲੱਤਾਂ ਦੇ ਉੱਪਰ ਨਾ ਬਹੁਤ ਸਾਰੇ ਚੀਰੇ ਪਏ ਹੋਏ ਆ ਜਿਵੇਂ ਸਲਵਾੜ ਦੇ ਨਾਲ ਪੈ ਜਾਂਦੇ ਆ ਜਿਵੇਂ ਆ ਦੇਖੋ ਹਨ ਜਦੋਂ ਆਪਾਂ ਭੱਜਦੇ ਆ ਪੱਠਿਆਂ ਪੁੱਠਿਆਂ ਦੇ ਵਿੱਚ ਦੀ ਚਰੀ ਦੇ ਵਿੱਚ ਇਹਦਾ ਜਿਹੜਾ ਬਾਡੀ ਦਾ ਸਟਰਕਚਰ ਆ ਉਹ ਬੜਾ ਮੁਲਾਇਮ ਆ ਬੜਾ ਨਰਮ ਆ ਮਤਲਬ ਇਹ ਪਤਾ पर ਵੀ ਇਹ ਸੜਕ ਤੇ ਰਹਿਣ ਵਾਲਾ ਬੰਦਾ ਨਹੀਂ ਇਹ ਰੋਡ ਸਾਈਡ ਤੇ ਰਹਿਣ ਵਾਲਾ ਸਰੀਰ ਨਹੀਂ ਹੈਗਾ ਰੋਡ ਤੇ ਰਹਿ ਕੇ ਤਾਂ ਸਰੀਰ ਵੀ ਪੱਥਰ ਵਰਗਾ ਹੋ ਜਾਂਦਾ ਰੋਡ ਤੇ ਰਹਿ ਕੇ ਤਾਂ ਸਰੀਰ ਨੱਤਾਂ ਬਾਹਾਂ ਪੈਰ ਆ ਜਿਹੜੇ ਨਾ ਉਹ ਪੱਥਰ ਵਰਗੇ ਹੋ ਜਾਂਦੇ ਆ ਇਹਦੇ ਤਾਂ ਦੇਖੋ ਜਿਹੜੇ ਪੈਰ ਆ ਪੂਰੇ ਨਰਮ ਪਏ ਆ ਥੱਲੇ ਚਿੱਟੇ ਪਏ ਆ वह ਵੀ ਕਿਉਂਕਿ ਨੰਗੇ ਪੈਰੀ ਨੰਗੇ ਪੈਰੀ ਸੀ ਇਹ ਹਾਂਜੀ ਹਾਂਜੀ ਨੰਗੇ ਪੈਰੀ ਸੀ ਇਹ ਕਿਉਂਕਿ ਵਿਚਾਰੇ ਦੀਆਂ ਚੱਪਲਾਂ ਚੁੱਪਲਾਂ ਵੀ ਪਤਾ ਨਹੀਂ ਕਿੱਥੇ ਰਹਿ ਗਈਆਂ ਜਾਂ ਲੈ ਗਈਆਂ ਤਾਂ ਪਰ ਇਹਦੇ ਪੈਰਾਂ ਦੇ ਵਿੱਚ ਕੰਡੇ ਵੱਜੇ ਹੋਏ ਦੇਖੋ ਆਹ ਕੰਡਾ ਲੱਗਿਆ ਹੋਇਆ ਕਿੱਡਾ ਆਹ ਦੇਖੋ ਕਾਲੇ ਆਹ ਦੇਖੋ ਪਸ ਪਈ ਪਈ ਆਹ ਦਰਦ ਵੀ ਮੰਨਦਾ ਦਰਦਮੰਦਾ ਜਿੱਥੇ ਆਪਾਂ ਦੱਬਦੇ ਆ ਜਿੱਥੇ ਇਥੇ ਕੰਡੇ ਆ ਨਾ ਅਰੇ ਇਥੇ ਵੀ ਕੰਡਾ ਹਾਰੇ ਇਹਦੇ ਵਿੱਚ ਕੰਡਾ ਵਾ ਨਾ ਅਰੇ ਇਥੇ ਵੀ ਆ ਤੇ ਇਸੇ ਤਰ੍ਹਾਂ ਇਹ ਬੱਚੇ ਦੇ ਜਿਹੜੇ ਦਿਮਾਗੀ ਹਾਲਾਤ पैर देखो पूरा एन साफ ਇੱਕ एक चंगे ਦਾ ਇਹ ਮੈਂਬਰ ਆ ਇਹ ਬੱਚਾ ਇਹ ਕਿਸੇ ਵਸਦੇ ਵਸਦੇ ਪਰਿਵਾਰ ਚੋਂ ਗੁੰਮਿਆ ਹੋਇਆ ਇਹ ਬੱਚਾ ਵਾ ਇਹ ਗੱਲ ਪੱਕੀ ਆ ਉਹ ਪਰਿਵਾਰ ਗਰੀਬ ਹੋ ਸਕਦਾ ਪਰ ਇਹਨੂੰ ਬੱਚੇ ਨੂੰ ਇਹਨੂੰ ਰੋਟੀ ਪਾਣੀ ਵਧੀਆ ਮਿਲਦਾ ਆ ਰਿਹਾ ਕਿਤੋਂ ਵੀ ਇਹਦੇ ਹੱਥ ਵੀ ਦੱਸਦੇ ਆ ਜਿਵੇਂ ਵੀਰ ਦੱਸਦੇ ਕੱਥਾਨੀਆਂ ਨਹੀਂ ਤਾਂ ਬਿਆਈਆਂ ਫਟ ਜਾਂਦੀਆਂ ਗੋਹਾ ਚੱਕ ਕੇ ਜਾਂ ਪੱਠੇ ਵੱਢ ਕੇ ਜਾਂ ਨਾ ਕਹੀ ਚਲਾ ਕੇ ਤੇ ਪਰ ਹਜੇ ਇਹ ਬੱਚਾ ਕਿਸੇ ਉਸ ਤਰ੍ਹਾਂ ਦੇ ਬੰਦੇ ਦੇ ਹੱਥ ਨਹੀਂ ਚੜਿਆ ਤੇ ਜਿਹੜੀ ਜਿਹੜੀ ਸਮੱਸਿਆ ਲੱਗਦੀ ਆ ਮੈਨੂੰ ਜਿਵੇਂ ਆ ਕਰ ਰਿਹਾ ਇਹ ਵੀ ਇਹਦੀ ਜਮਾਂਦਰੂ ਨਹੀਂ ਲੱਗਦੀ ਮੈਨੂੰ ਇਹ ਬਾਅਦ ਦੇ ਵਿੱਚ ਸਾਨੂੰ ਲੱਗਦਾ ਵੀ ਜਾਏ ਕਿਸੇ ਤੋਂ ਡਰ ਗਿਆ ਬਹੁਤ ਜ਼ਿਆਦਾ ਇਹ ਨਾ ਕੋਈ ਮੰਨ ਲਓ ਹੈਪਨ ਹੀ ਇਦਾਂ ਦਾ ਹੋਇਆ ਕੋਈ ਧੱਕਾ ਹੋਇਆ ਇਹਦੇ ਨਾਲ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਮੰਨ ਲਓ ਕੁੱਟਮਾਰ ਜ਼ਿਆਦਾ ਕਰਤੀ ਇਹਦੇ ਨਾਲ ਕੋਈ ਕੀ ਹੋਇਆ ਇਹ ਵਾਇਰਲ ਨੂੰ ਪਤਾ ਜਾਂ ਭਵਿਕ ਦੀ ਗੋਚ ਆਏ ਤੁਸੀਂ ਸਾਰੇ ਜਾਣ ਕੇ ਦੱਸ ਸਕਦੇ ਹੋ ਸਾਨੂੰ ਪਤਾ ਕਰਕੇ ਇਹ ਜਾਣਕਾਰੀ ਸਾਨੂੰ ਮੁਹੱਈਆ ਕਰਾ उस ਰਾਜ ਤਿੱਕਰ ਜਿਹੜਾ ਅੱਜ ਆਪਣੇ ਲਈ ਰਾਜ ਆ ਹੋ ਸਕਦਾ ਕੱਲ ਸਵੇਰ ਤਿੱਕਰ ਇਹ ਸਾਰੀਆਂ ਪਰਤਾਂ ਖੁੱਲ ਜਾਣਾਂ वीर ਇਸ ਵੀਰ ਨੇ ਆਪਣਾ ਨਾਮ ਵੀ ਨਹੀਂ ਦੱਸਿਆ ਵੀਰ ਹੁਣੇ ਪਿਛਲੇ 5-6 ਘੰਟਿਆਂ ਤੋਂ ਇਹਦੇ ਨਾਲ ਨੇ ਕਿੰਨੇ ਵਜੇ ਦਾ ਮਿਲਿਆ ਇਸ ਵੀਰ ਦਾ ਸਾਨੂੰ ਇਹ ਇੱਕ ਤੇ 9 ਘੰਟਿਆਂ ਦੇ ਵਿੱਚ ਇਹਨਾਂ ਨੂੰ 9:30 ਹੋ ਗਏ ਤੇ ਨਾਮ ਵੀ ਨਹੀਂ ਦੱਸਿਆ ਨੇ ਵੀਰ ਨੇ ਇਹ ਤੇ ਕਰ ਆਪਣਾ ਤੇ ਇਸ ਕਰਕੇ ਇਹਦੀ ਆਈਡੈਂਟਿਟੀ ਆ ਜਿਹੜੀ ਉਹ ਇਹੀ ਐ ਇੱਕ ਵੀ ਜਿਹੜੀ ਇਹਦਾ ਚਿਹਰਾ ਵਾ ਤੇ ਇਹਨੂੰ ਜਰੂਰ ਤੁਸੀਂ ਪਛਾਣਨ ਦੀ ਕੋਸ਼ਿਸ਼ मेरा नाम श्री सत्येंद्र सिंह है सत्येंद्र सिंह अफड़ा रे ए पाया दिया जी जेड़ा स पाया एक ए दे ਥੱਲੇ ਜੀ ਚੁੰਨੀ ਬੰਨੀ ਸੀ ਉੱਤੇ ਜੀ ਲੋਰ ਪਾਈ ਲੋਰ ਪੰਦਰੀ ਪੈਂਟਾ ਸੀਗੀ ਸੀਗਾ ਉਹ ਲਿਆ ਚੱਕ ਕੇ ਕਿੱਥੇ ਆ ਮਤਲਬ ਕਿ ਥੱਲੇ ਜੀ ਇਹਦੇ ਜਿਹੜੀ ਚੁੰਨੀ ਸੀ ਨਾ ਇੰਨੀ ਕਿ ਜ਼ਿਆਦਾ ਟਾਈਟ ਸੀ ਵੀ ਸਾਨੂੰ ਵੱਢਣੀ ਪਈ ਸਰ ਲੱਗ ਤੇ ਹੈ ਹਾਂ ਲੱਗ ਤੇ ਹੈ ਪੂਰੀ ਟਾਈਟ ਸੀਗੀ ਹੈ ਚੰਗੀ ਤਰ੍ਹਾਂ ਪੂਰੀ ਟਾਈਟ ਕਰਕੇ ਬੰਨੀ ਸੀ ਉਹ ਗੱਲ ਨਹੀਂ ਸੀ ਕੋਈ ਆਪ ਹੀ ਬੰਨੀ ਹੋ ਸਕਦੀ ਹੁਣ ਇਹਨੇ ਆਪ ਤਾਂ ਨਹੀਂ ਬੰਨੀ ਹੋਣੀ ਵੀ ਆਪ ਪਹਿਲਾਂ ਚੁੰਨੀ ਬੰਨ ਜਾਏ ਨੂੰ ਕਿਨੇ ਬੰਨਿਆ ਬੰਨਿਆ ਹੋਗਾ ਨਾ ਛੋਟ ਛੋਟ ਕੇ ਭੱਜ ਕੇ ਆਇਆ ਉੱਥੇ ਕਿਉਂਕਿ ਜਿਹੜਾ ਆਹ ਕੁੜਤਾ ਵੀ ਸੀ ਜਿਹੜਾ ਪਾਇਆ ਹੋਇਆ ਜਿਹੜਾ ਇਹਦੇ ਆਹ ਚੋ ਨਹੀਂ ਬਣਦੀ ਹਾਂ ਜਾਲੇ ਇਹਦੇ ਤੋਂ ਆਹ ਚੋ ਨਹੀਂ ਦੇ ਦੋ ਅਸੀਂ ਦੋ ਲੜਾਂ ਚ ਕਰਕੇ ਵਧੀਆ ਆਹ ਘੱਟ ਦੇ ਲਓ ਤੁਸੀਂ ਕਿੰਨੀ ਟੈਟ ਆ ਇਹ ਸੀ ਬਣਿਆ ਹੋਇਆ ਸੀ ਹੈ ਆਹ ਆਹ ਘੱਟ ਆਹ ਗੱਠ ਹੈ ਇਹ ਅਸੀਂ ਬਹੁਤ ਟਰਾਈ ਕੀਤੀ ਹੈ ਪਹਿਲਾਂ ਖੋਲਣ ਦੀ ਆਕਰ ਨੂੰ ਫਿਰ ਸਾਨੂੰ ਭਲੇਟ ਲੈ ਕੇ ਕੱਢਣੀ ਪਈ ਵੱਢਣੀ ਪਈ ਹਾਂਜੀ ਭਲੇਟ ਵੀ ਨਹੀਂ ਸੀਗਾ ਪੈਂਦਾ ਐ ਨਾਲ ਇਹ ਡੀਜ਼ਲ ਜਿਹੜੀ 스멜 ਆਉਂਦੀ ਹੈ ਮਤਲਬ ਟਰੱਕ ਦੇ ਲੱਗਿਆ ਜਾਂ ਉੱਥੇ ਓਏ ਓਏ ਓਏ ਓਏ ਓਏ ਓਏ ਆਦੇ ਪਾਣੀ ਕੋਸ਼ਿਸ਼ ਪਾਣੀ ਦਾ ਪੀ ਲੈ ਦਾ ਲੱਕ ਬੰਨਿਆ ਹੋਇਆ ਸੀਗਾ ਤੇ ਜਿਵੇਂ ਕਮਰ ਕਸਾ ਬੰਨਿਆ ਹੁੰਦਾ ਉਵੇਂ ਬੰਨਿਆ ਸੀ ਜਿਹੜੀ ਗੱਠ ਸੀ ਉਹ ਆਹ ਪਾਸੇ ਸੀ ਜਾਂ ਫਰੰਟ ਤੇ ਸੀ ਆ ਬੈਕ ਸਾਈਡ ਤੇ ਆ ਪਿੱਛੇ ਜੀ ਸੀ ਹਾਂ ਕਿਉਂਕਿ ਜੀ ਇੰਨੀ ਟਾਈਟ ਸੀ ਉਹ ਘੁੰਮ ਵੀ ਨਹੀਂ ਸਕਦੀ ਹੈ ਨਾ ਜਿਹਨੇ ਆ ਬੰਨੀ ਹੋ ਬਣ ਸਕਦਾ ਸੀ ਤੇ ਆ ਫੋਨ ਫੜੇ ਕੱਕੇ ਵੱਜੀ ਜਾਂਦਾ ਤੇ ਜੇ ਆਪਾਂ ਵੀਰ ਕੋਈ ਭੈਣ ਪਛਾਣਦਾ ਇਸ ਚੁੰਨੀ ਨੂੰ ਹਨਾ ਤੇ ਆ ਸਿੱਧਾ ਕਰਦੇ ਪਜਾਮਾ ਸਿੱਧਾ ਕਰਦੇ ਪੁੱਠਾ ਵਾ ਕਿਸੇ ਦਾ ਹੀ ਆ ਪੁੱਠਾ ਵਾ ਤਾਂ ਜਰੂਰ ਹਨਾ ਕੋਸ਼ਿਸ਼ ਕਰਿਓ ਆਹ ਇਹਦੇ ਕੁੜਤਾ ਪਾਇਆ ਹੋਇਆ ਸੀਗਾ ਹਾਫ 슬ੀਵ ਕੁੜਤਾ ਵਾ ਤੇ ਇਹਦੀ ਪਾਕਟਾਂ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ ਬਾਕੀ ਤੁਸੀਂ ਦੇਖ ਲਓ ਅਸੀਂ ਤਾਂ ਇਨਾ ਫੁੱਲਾ ਫੁੱਲਾ ਰੱਖੀ ਤਾ ਤੇ ਅੱਜ ਜੇ ਗੱਲ ਕਰੀਏ ਆਪਾਂ ਇਹ ਵੀਰ ਦੇ ਹਾਲਾਤਾਂ चंगा ਵਧੀਆ साफ ਸੁਥਰਾ ਪਜਾਮਾ ਫੜੀ ਅੰਜੀਬ ਘਰ ਦੇ ਵਿੱਚ ਜਿਹਦੀ ਜੇਪਾ ਫਟੀ ਹੋਈ ਆ तो ਤੇ ਇਹ ਕੱਪੜੇ ਪਾਏ ਹੋਏ ਸੀ ਵੀਰ ਦੇ पाया ਪਜਾਮਾ ਪਾਇਆ ਹੋਇਆ ਸੀ पाया ਆਹ ਕੁਰਤਾ ਪਾਇਆ ਹੋਇਆ ਸੀ ਇਹਦੇ ਜੇ ਕਿਸੇ ਨੇ ਕਈ ਵਾਰ ਕੋਈ ਗੁੰਮਸ਼ੁਦਾ ਦੀ ਫੋਟੋ ਪਾਈ ਹੁੰਦੀ ਹੈ ਪੋਸਟਰ ਸ਼ੇਅਰ ਕੀਤਾ ਹੁੰਦਾ ਹਨਾ ਹਰੇ ਰੰਗ ਦਾ ਪਜਾਮਾ ਤੇ ਗ੍ਰੇ ਹਰੇ ਰੰਗ ਦਾ ਕੁਰਤਾ ਤੇ ਗ੍ਰੇ ਕਲਰ ਤੇ ਆਹ ਚੁੰਨੀ ਇਹਦੇ ਲੱਕ ਨੂੰ ਬੰਨੀ ਹੋਈ ਸੀ ਬਹੁਤ ਟਾਈਟ ਕਰਕੇ ਤੇ ਇਹ ਵੀਰ ਆਪਣਾ ਨਾਮ ਵੀ ਨੀ ਦੱਸ پا ਰਿਹਾ ਰਾਜੂ ਇਹ ਰਾਜੂ ਹੋ ਜਾਓ ਖੜੇ ਹੋ ਜਾਓ ਆ ਗੁੱਸਾ ਤਾਂ ਨਹੀਂ ਕੀਤਾ ਰਾਜੂ ਕਿਵੇਂ ਹੋ ਭਾਈ ਕਿਆ ਹਾਲ ਹੈ ਰਾਜੂ ਤੁਹਾਡੀ ਮੰਮੀ ਦਾ ਨਾਮ ਕੀ ਹੈ ਤੁਹਾਡੀ ਮੰਮੀ ਦਾ ਨਾਮ ਕੀ ਹੈ ਬੇਟਾ ਏ ਭਾਈ ਤੁਹਾਡੀ ਮੰਮੀ ਦਾ ਨਾਮ ਕੀ ਹੈ नबिया ठीक है और पापा का नाम क्या है ए राजू पापा का नाम क्या है, है? पिताजी का नाम क्या है हैं पिताजी का नाम क्या है जे सपनों का घर है अपना जे अपना घर है सपनों वाला क्या बोलते हैं राजू सपनों वाला घर तुम्हारे को सपने आते हैं ए राजू भाई सपने आते हैं रात को हैं सपने आते हैं है? राजू भाई सपने आते हैं तेरे को में राजू तुम्हारा नाम क्या है राजू राजू है ठीक है भाई और तुम्हारी मम्मी का नाम क्या है राजू भाई मम्मी का नाम क्या है राजू भाई भाई अपना नाम अम्मा का नाम क्या है अम्मा का राजू भाई मां का नाम अम्मा का नाम क्या है अम्मा का राजू भाई ए भाई अम्मा का नाम क्या है अम्मा का नाम क्या है ਭਾਈ ए hey भाई अम्मा का नाम क्या है ए भाई अम्मा का नाम क्या है ए भाई अम्मा का नाम क्या है भाई भाई अम्मा का नाम क्या है अम्मा का ਮੰਮਾ ਦਾ ਨਾਮ ਕੀ ਹੈ ਨਾ ਨਾ ਮੰਮਾ ਦਾ ਨਾਮ ਕੀ ਹੈ ਕਿਉਂ ਕਿਉਂ ਕੁਝ ਨਹੀਂ ਹੁੰਦਾ ਕੀ ਨਾਮ ਮੰਮਾ ਦਾ ਵੈਸੇ ਭੁੱਖਾ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਕੋ ਮਾਗਾ ਨਾਮ ਕੀ ਹੈ ਕਾ ਨਾਮ ਕੀ ਹੈ ਨਾ ਵੀ ਆ ਨਾ ਵੀ ਆ ਨਾ ਵੀ ਆ ਨਾ ਵੀ ਆ ਨਾ ਨਾ ਨਾ ਨਾ ਕੀ ਨਾਮ ਹੈ ਮਾਗਾ ਨਾਮ ਕੀ ਹੈ ਨਾ ਵੀ ਆ ਮਾਗਾ ਨਾਮ ਮਾਗਾ ਨਾਮ ਕੀ ਹੈ ਨਾਮ ਕੀ ਭਾਈ ਅਰੇ ਬਤਾ ਯਾਰ ਕੋਈ ਨਾਮ ਪੁੱਛ ਰਿਹਾ अम्मा का नाम क्या है भाई ए भाई भाई नहीं मेरा अम्मा का नाम बता ले यार भाई बता दे यार क्या नाम है ना ना ना ना ओए क्या नाम है बताओ ए भाई राजू भाई तुम्हारा नाम क्या है ए राजू भाई तुम्हारा नाम क्या है तुम्हारा नाम क्या है बताओ तुम्हारा नाम क्या बताओ सही में ਕਾ ਨਾਮ ਹੈ ਬਤਾਓ ਤੂੰ ਮੇਰਾ ਭਾਈ ਨਹੀਂ ਹੈ ਨਾ ਤੂੰ ਮੇਰਾ ਭਾਈ ਨਹੀਂ ਹੈ ਭਾਈ ਸੇ ਦੋਸਤੀ ਨਹੀਂ ਪਾਣੀ ਬੈਠ ਜਾਓ ਜੀ ਕੀ ਖਾਓਗੇ ਖਾਣ ਨੂੰ ਲਿਓ ਵਧੀਆ ਚੀਜ਼ ਲਿਆ ਕੇ ਦੇ ਕੋਈ ਖਾਂਦਾ ਹਾਂ ਭਈਆ ਭਈਆ ਭਈਆ ਛੱਡੀ ਛੱਡੀ ਛੱਡੀ ਮੜਾ ਛੱਡ ਦੇ ਛੱਡ ਦੇ ਹਾਂ ਕਾਹ ਆਣਾ ਰਾਜੂ ਭਾਜਣਾ ਕੋਈ ਨਾ ਕੋਈ ਨਾ ਕਿੱਦ ਨੀ ਭਾਜਦਾ ਬਸ ਨੇ ਐਂ ਕਰਕੇ ਬਹਿ ਜਾਣਾ ਨਹੀਂ ਆਇਆ ਹੈ ਕਰੀ ਜਾਣਾ ਉਹ ਕੁੱਤਾ ਖੁੱਲਾ ਕੁੱਤਾ ਖੁੱਲਾ ਉਧਰ ਡੌਗੀ ਖੁੱਲਾ ਵਾ ਡੌਗੀ ਓ ਰਾਜੂ ਭਾਈ ਪੰਪ ਲੱਗ ਗਿਆ ਹੋਇਆ ਸੀ ਜੀ ਹੂੰ ਕੋਲ ਪਿੱਛਲਾ ਕਿ ਜਿੱਦ ਵਿੱਚ ਵੜ ਕੇ ਬੈਠੀ ਹੈ ਜੀ ਫਿਰ ਉਹ ਸਾਰੀ ਸੋਚ ਹੋਇਆ ਬਸ ਹਾਂ ਹੁਣ ਸੌਂ ਗਿਆ ਸੀ ਏ ਨੀਕੋ ਓਏ ਨਾ ਏ ਨੀਕੋ ਸਕੈ ਮਰਦੇ ਨਾ ਮੇ ਕੱਢ ਲਓ ਕੱਢ ਲਓ ਸੌਰੀ ਕੱਢ ਲਓ ਜੇ ਖਾਣਾ ਖਾ ਲਓ ਬਾਈ ਕੋ ਬਾਈ ਖਾ ਕੇ ਖੁਸ਼ ਹੋ ਜਾਓਗੇ ਹਾਂ ਨਹੀਂ ਬਾਈ ਹੋ ਜਾਓਗੇ ਖਾ ਲਓ ਹੱਥ ਮੇਰਾ ਤੂੰ ਮੇਰਾ ਛੋਟਾ ਭਾਈ ਨਾ ਨਾ ਨਾ ਇਧਰ ਨਾ ਤੂੰ ਮੇਰੇ ਪਾਸ ਤੂੰ ਮੇਰਾ ਛੋਟਾ ਭਾਈ ਛੋਟਾ ਭਾਈ ਛੋਟਾ ਭਾਈ ਹੈ ਤੁਮੇਰਾ ਠੀਕ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੰਕੜ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਤ ਆ ਜੁਨੀ ਸੇਵੰਗੁਰ ਪ੍ਰਸਾਦ ਜਾਪਾਂ ਸਤਜੁਗਾਰ ਸਚ ਹੈ ਪ੍ਰੀ ਸਚਾਨਨ ਕੋ तो तो मेरा छोटा भाई है हम ये राजू भाई तो तो मेरा छोटा भाई है यार हैं कोई ना हद है मैं सब ठीक है सब ठीक हो जाना है तो चल आज चल आज चल गया मैं तेरा चक्कर लगा के लेके हूं इधर तेरे दोस्त भी आ पराकमा के लेके आने सारे दोस्त अपने हैं, हैं है जहां पे पिताजी हैं अंकल जी हैं सब हैं यहां पे ठीक है जे क्या लिखा है राजू जे क्या लिखा है सामने हो और ये ऊपर देखो ऊपर देखो वो क्या लिखा है ऊपर वो क्या लिखा है राजू वो क्या लिखा है बेटा ऊपर जे बहन है से लेके आई कल परसों मिली है बहुत बुरी हाल में थी ये भी मेंटली ठीक नहीं थी ठीक है अब ठीक हो गई ये दीदी अब वो बैठ जाओ जा बैठ जाओ बैठ बैठ ਬੇੜ ਜਾਓ ਬੇੜ ਜਾਓ ਬੇੜ ਜਾਓ ਹਾਂ ਬੇੜ ਕੋਈ ਕੋਸ਼ਿਸ਼ ਨਹੀਂ ਬਣੋਰੇ ਕੋਈ ਕੋਸ਼ਿਸ਼ ਨਹੀਂ ਕਹਿਣਾ ਗਾ ਜੂਸ ਪੀ ਲੈ ਨਾ ਨਾ ਵੇ ਵੇ ਵੇ ਵੇ ਵੇ ਕੁਛ ਨਹੀਂ ਹੋਤਾ ਕੁਛ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਰਾਜੂ ਕੁਛ ਨਹੀਂ ਹੁੰਦਾ ਓਏ ਰਾਜੂ ਬੇਟਾ ਅਨੇ ਕਾ ਹੈ ਜੇ ਤਾਂ ਅੱਛੀ ਚੀਜ਼ ਹੈ ਅੱਛੀ ਚੀਜ਼ ਅਰੇ ਦੁੱਧ ਹੈ ਭਾਈ ਦੁੱਧ ਹੈ ਅਰੇ ਕੁਛ दूध है पकड़ पकड़ चल दूध पी ओ दूध ताही टकराओगे ना ना ना ना अच्छा दूध दे हां दूध है पी ले पकड़ पी ले अपने अपने अपने आप के लिए अपने आप के लिए अपने आप पीले पीले पीले भाई, पीले कपड़े गंदे हो रहे हैं देखो सारी टी-शर्ट गंदे हो गई साफ नहीं होगी दोबारा पगले पगले पगले ਪੀ ਲੈ ਬੇਟਾ ਪੀ ਲੈ ਥੋੜਾ ਪੀ ਲੈ ਸਵਾਦ ਆ ਠੀਕ ਪੀ ਲੈ ਹੂੰ ਮਨ ਕਰ ਤਾ ਠੀਕ ਪੀ ਲੈ ਹਾਂ ਦੇਖਿਆ ਆਲੇ ਪੜ ਹੁਣ ਆਪੇ ਪੀ ਲੈ ਹੁਣ ਆਪੇ ਚਲੇ ਜਾਏਗਾ ਸੂਰਜ ਜੇ ਪੀ ਲੈ ਤੂੰ ਪਹਿਲੇ ਸੂਰਜ ਵੀ ਆ ਰਹਾ ਹਾਂ ਲੈ ਕੇ ਆਤਾ ਸੂਰਜ ਨੂੰ ਸੂਰਜ ਨੂੰ ਵੀ ਕੇ ਆਤਾ ए भाई ए भाई ए भाई भैया ए भाई कुछ नहीं होता राजू भाई राजू भाई राजू भाई ए राजू राजू भाई ओ वीडियो ओ देखो वीडियो ਫੋਟੋ ਖਿੱਚੀ ਵੀ ਫੋਟੋ ਫੋਟੋ ਖਿੱਚੀ ਇੱਦਾਂ ਫੋਟੋ ਖਿੱਚਾ ਲੈ ਫੋਟੋ ਖਿੱਚਾ ਲੈ ਰਾਜੂ ਭਾਈ ਉਹਦੇ ਫੋਟੋ ਉਹਦੇ ਫੋਟੋ ਦੇ ਨਾ ਨਾ ਪਾਰਸ਼ਿਤ ਹੋਇਆ ਹੋਇਆ ਹੈ ਰੇ ਤਾਂ ਨਾ ਬਹੁਤ ਜ਼ਿਆਦਾ ਹਾਂ ਹਾਂ ਜੀ ਨਾ ਪਹਿਲਾਂ ਸਵੇਰੀ ਤੱਕ ਅੰਕਲ ਕਰਦਾ ਸੀ ਅੰਕਲ ਨਾ ਕਰੋ ਨਾ ਕਰੋ ਹੁਣ ਹਾਂਜੀ ਹੁਣ ਹਾਂਜੀ ਜਦੋਂ ਏ ਬਾ ਕੁਛ ਨਹੀਂ ਹੋ ਕੁਛ ਨਹੀਂ ਹੋ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਆ ਕੁਛ ਨਹੀਂ ਕੁਛ ਨਹੀਂ ਆ ਉੱਟਕੇ ਬੈਠ ਪੁੱਤ ਸਾਰ ਸਾਰ ਸਾਰ ਸਾਰ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਬਟਕਰੀ ਕੁਝ ਨਹੀਂ ਕੁਝ ਨਹੀਂ ਪਕੜ ਕੇ ਪਕੜ ਲੈ ਰਾਜੂ ਭਾਈ ਨਹੀਂ ਮੇਰਾ ਰਾਜੂ ਭਾਈ ਨਹੀਂ ਮੇਰਾ ਰਾਜੂ ਮੇਰਾ ਮੇਰਾ ਅਬ ਪੀ ਲਓ ਮੈਂ ਛੱਡ ਪੀ ਲਓ ਆਪਣੇ ਆਪ ਮੈਂ ਛੱਡ ਦੂੰਗਾ ਆਪਣੇ ਆਪ ਪੀ ਲੈ ਆਪਣੇ ਆਪਣੇ ਆਪ ਪੀ ਲਓ ਅਰੇ ਬਗਲੇ ਇਨੋ ਹਸਪੀਟਲ ਹੀ देखना ਪੈਣਾ ਨਾ ਹਾਂ ਚਲੋ ਬਸ ਸਾਡੀ की ਕੀ ਬੇਨਤੀਆਂ ਜੀ ਜੇ ਕੋਈ ਭੈਣ ਭਰਾ ਪਛਾਣਦਾ ਇਸ ਬੱਚੇ ਨੂੰ ਦੇਖੀ ਥੱਲੇ ਬੋਤਲ ਪੇ ਡੋਲਨ ਜਾ ਤਾਂ ਤਾਂ ਗੱਡੀ ਸੰਭਾ ਸਾਡੇ ਨਾਲ जे ਸੰਪਰਕ ਕਰਿਓ ਤੇ ਜੇ ਕੋਈ ਭੈਣ ਭਰਾ ਇਸ ਬੱਚੇ ਨੂੰ ਇਹਦੇ ਘਰ ਤੱਕਰ ਪਹਚਾਣ ਚ ਕੋਈ ਮਦਦ ਕਰ ਸਕਦਾ ਤਾਂ ਇੱਕੋ ਇੱਕ ਤਰੀਕਾ ਵਾ ਵੀ ਇਹ ਬੱਚੇ ਦੀ ਵੀਡੀਓ ਇਧਰ ਹੋਈ ਮੇਰੇ ਮੜਾ ਆ ਮੇਰੇ ਓ ਪੁੱਤ ਓਏ ਰਾਜੂ ਰਾਜੂ ਬਾਤ ਸੁਣੋ ਇਧਰ ਦੇਖੋ ਮੇਰੀ ਤਰਫ ਬੇਟਾ ਬਾਤ ਸੁਣੋ ਮੇਰੀ ਰਾਜੂ ਬਾਤ ਸੁਣੋ ਇਧਰ ਦੇਖੋ ਮੇਰੀ ਤਰਫ ਮੇਰੀ ਤਰਫ ਦੇਖੋ ਬੇਟਾ ਓਏ ਇਹ ਰਾਜੂ ਭਾਈ ਓਏ ਰਾਜੂ ਭਾਈ ਕਿਵੇਂ ਹਾਂ ਉਹ ਲੁਧਿਆਣਾ ਲੁਧਿਆਣਾ ਮੈਂ ਲੁਧਿਆਣਾ ਲੁਧਿਆਣਾ ਹੈ ਲੁਧਿਆਣਾ ਵਿੱਚ ਹੈ ਨਾ ਰਾਜੂ ਲੁਧਿਆਣਾ ਵਿੱਚ ਹੈ ਹਮ ਕਿਉਂ ਲੁਧਿਆਣਾ ਵਿੱਚ ਹੈ ਬੇਟਾ ਅਵੇ ਰਾਜੂ ਭਾਈ ਆਪਣਾ ਨਾਮ ਤੋਂ ਬਤਾ ਦਿਓ ਯਾਰ ਪਹਿਲੇ ਨਾਮ ਬਤਾ ਦਿਓ ਫਿਰ ਪਹਿਲੇ ਨਾਮ ਬਤਾ ਦਾਂ ਗੁਦਗੁਦੀ نکال ਦੇਂਗੇ ਗੁਦਗੁਦੀ نکال ਦੇਂਗੇ ਨਾ ਨਾਮ ਬਤਾ ਦਿਓ ਨਾ ਰਾਜੂ ਨਾਮ ਤਾਂ ਬਤਾ ਦੇ ਯਾਰ ਵਈਆ ਵਈਆ ਨਾਮ ਬਤਾ ਦੇ ਤੇਰਾ ਨਾਮ ਕਿਆ ਹੈ ਸਹੀ ਨਾਮ ਬਤਾ ਸਹੀ ਨਾਮ ਬਤਾ ਦੇ ਬੇਟਾ ਕਿਆ ਆਂਟੀ ਨਾਮ ਕਿਆ ਹੈ ਏ ਭਾਈ ਕੇ ਬੈਠੋ ਉੱਠ ਥੋੜਾ ਉੱਠ ਕੇ ਬੈਠ ਕਿਆ ਨਾਮ ਹੈ ਬਤਾਓ ਕਿਆ ਨਾਮ ਹੈ ਕਿਆ ਨਾਮ ਹੈ ਬੇਟਾ ਨਾਮ ਬਤਾਓ ना, नाम बताओ ਬਤਾਓ ਬੱਚਾ ਨਾਮ ਬਤਾਓ ਜੁੜੀ ਮੇਰੀ ਇਸ ਤਰ੍ਹਾਂ ਕਿ ਵੀਰ ਅੱਜ ਸਾਡੇ ਕੋਲੇ ਪਹੁੰਚੇ ਆ ਸਮਰਾਲੇ ਸ਼ਹਿਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਂ ਤੇ ਮਹੱਲਾਵਾ ਜਿਹੜਾ ਉਸ ਮਹੱਲੇ ਤੋਂ ਲੈ तो लेके आए ने ਨਨਕਾਣਾ ਸਾਹਿਬ ਸਕੂਲ ਦੇ ਆਪੋਜ਼ਿਟ ਸਾਈਡ ਜਿਹੜੀ ਰੋਡ ਜਾਂਦੀ ਆ ਮਾਚੂਵਾੜੇ ਦੇ ਜੰਗਲਾਂ ਨੂੰ ਉਸ ਰੋਡ ਤੋਂ ਲੈ ਕੇ ਆਏ ਨੇ ਵੀਰ ਸਮਰਾਲੇ ਸ਼ਹਿਰ ਤੋਂ ਲੈ ਕੇ ਆਏ ਨੇ ਧੰਨਵਾਦ ਇਹਨਾਂ ਛੋਟੇ ਵੀਰਾਂ ਦਾ ਚਾਰ ਜਾਣੇ ਆਏ ਤੁਸੀਂ ਵੀਰੇ ਕੀ ਨਾਂ ਇੱਕ ਤੁਹਾਡਾ ਇੱਕ ਇਹਨਾਂ ਦਾ ਨਾਮ ਅਕਾਸ਼ਦੀਪ ਸਿੰਘ ਇੱਕ ਸਾਡੇ ਨਾਲ ਇੱਕ ਕਰਨਵੀਰ ਇੱਕ ਵੀਰ ਦਾ ਨਾਮ ਅਮਰਿੰਦਰ ਸਿੰਘ ਅਮਰਿੰਦਰ ਇਹ ਚਾਰੇ ਵੀਰ ਸਮਰਾਲੇ ਤੋਂ ਪਹੁੰਚੇ ਇੱਥੇ ਸਾਡੇ ਕੋਲੇ ਧੰਨਵਾਦ ਦੇ ਆਸੀਂ ਇਹਨਾਂ ਦੇ ਜਿਹੜਾ ਇਹਨਾਂ ਨੌਜਵਾਨਾਂ ने ਇਹ ਅਪਰਾਧ ਕੀਤਾ ਹੁਣ ਜੇ ਇਹ ਵੀ ਵੀਰ ਉੱਥੇ ਇਗਨੋਰ ਕਰ ਦਿੰਦੇ ਇਹਨੂੰ ਦੇਖ ਕੇ ਛੱਡ ਕੇ ਚਲੇ ਜਾਂਦੇ ਤਾਂ ਪਤਾ ਨਹੀਂ ਇਹਨਾਂ ਵਿਚਾਰੇ ਨਾਲ ਕੀ ਬੀਤਦੀ ਇੱਕ ਜੋਕ ਇੱਕ ਲੀਜ਼ ਲੀਚ ਜਿਹਨੂੰ ਕਹਿੰਦੇ ਆ ਉਹ ਇਹਦਾ ਖੂਨ ਚੂਸ ਰਹੀ ਸੀ ਤੇ ਇਸ ਤਰ੍ਹਾਂ ਕਿੰਨੇ ਦਿਨਾਂ ਤੋਂ ਇਹ ਬੱਚਾ ਇਦਾਂ ਦੇ ਹਾਲਾਤਾਂ 'ਚ इस ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹਨਾਂ ਵੀਰਾਂ ਦਾ ਕੀਤਾ ਹੋਇਆ ਜਿਹੜਾ ਇਹ ਉਪਰਾਲਾ ਇਹ ਕਿਸੇ ਅਰਥ ਲੱਗ ਸਕੇ ਇਸ ਉਪਰਾਲੇ ਨੂੰ ਕੋਈ ਸਫਲਤਾ ਮਿਲ ਸਕੇ ਬਸ ਇਹ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ ਛੋਟੇ ਵੀਰ ਤੁਸੀਂ ਇੱਥੇ ਲੈ ਕੇ ਇਨੇ ਕੋਈ ਗੱਲ ਨਹੀਂ ਇਹਦਾ ਘਰ ਲੱਭ ਜਾਣਾ ਇਹਨੇ ਠੀਕ ਹੋ ਜਾਣਾ ਵਾ ਕੋਈ ਐਡੀ ਸਮੱਸਿਆ ਨਹੀਂ ਹੈਗੀ ਇਹਦੀ ਇਹਦੇ ਹਿਸਾਬ ਨਾਲ ਆ ਮੈਂ ਇਹਨੂੰ ਵਿਚਾਰੇ ਕੇ ਬੜਾ ਬੜਾ ਭੱਜ ਗਈ ਸੀ ਆ ਜਦੋਂ ਕੋਲ ਜਾ ਕੇ ਦੇਖਿਆ ਬਹੁਤ ਜਿਆਦਾ ਖਰਾਬ ਸੀ ਹਾਂ ਹਾਂ ਮੈਂ ਕਾਹ ਕਾਹ ਕਾਹ ਕਾਹ ਨਾ ਕੋਈ ਨਹੀਂ ਕੋਈ ਨਹੀਂ ਮੈਂ ਥੋੜਾ ਜਿਹਾ ਹਲਾ ਕੇ ਮਤਲਬ ਬੁੱਤ ਲੈ ਬੁੱਤ ਬੁੱਤ ਬੁੱਤ ਬਹੁਤ ਜਿਆਦਾ ਨਹੀਂ ਤੇਰੇ ਸਾਹਮਣੇ ਬੱਚਾ ਤੋਂ ਬਾਦ ਜਦੋਂ ਤੇਨੇ ਜੀ ਸਾਥੋਂ ਬਾਹਰ ਬਾਹਰ ਲੈ ਕੇ ਆਈ ਅਰੇ ਅਰੇ ਅਰੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਨਾ ਨਾ ਨਾ ਫਿਰ ਪਤਾ ਲੱਗਿਆ ਜੀ ਕਿ ਜੋਕ ਚਿੰਬੜੀ ਹੋਈ ਮੈਂ ਫਿਰ ਫਟਾਫਟ ਭੱਜ ਕੇ ਜਾ ਕੇ ਉਹਨੂੰ ਨੂਨ ਪਾ ਕੇ ਲਾਇਆ ਨੂਨ ਪਾ ਕੇ ਲਾਇਆ ਨੂਨ ਪਾ ਕੇ ਜਦੋਂ ਲਾਈ ਜੀ ਕਿੰਨਾ ਸਾਰਾ ਫੋਮ ਵੱਡੀ ਜੂ ਇਹ ਨਸਾਰਾ ਇਹਦਾ ਪੈਰ ਨੂੰ ਖੂਨ ਲੱਗਿਆ ਸੀ ਉਹ ਵੀ ਜੋਕ ਦੇ ਵਿੱਚੋਂ ਨਿਕਲ ਰਿਹਾ ਸੀ ਹੈਨਾ ਕਿਉਂਕਿ ਜੋਕ ਕੀ ਕਰਦੀ ਹੁੰਦੀ ਹੈ ਨਾ ਜਿੰਨਾ ਪੀ ਜਾਂਦੀ ਹੈ ਉਹਨਾਂ ਪਿੱਛੇ ਦੀ ਫੇਰ ਕੱਢੀ ਜਾਂਦੀ ਆ ਉਹ ਉਹ ਪੀੜੋਂ ਹਟਦੀ